ਮੈਂ ਗੁਰੂ ਮੰਨਿਓ ਪੁਰ ਦਾਤ ਲਾ ਲਓ ਜੇ ਮੈਨੂੰ ਪਹਿਲੀ ਐ ਥੋੜਾ ਥੋੜਾ ਜਾ ਐ ਹੋਣ ਲੱਗ ਜਾਂਦਾ ਵੀ ਯਰੇ ਇਹ ਕਮਾ ਆਉਣਾ ਸੋ ਮੈਨੂੰ ਕਿਤਨੇ ਕਿਤੇ ਲੱਗਦਾ ਵੀ ਕਿਤਨੇ ਹੀ ਰਿਹਾ ਕਿੱਦਾਂ ਆਉ ਤੂੰ ਪਹਿਲਾਂ ਹੀ ਦੱਸਦਾ ਰਿਹਾ ਤੇਰੇ ਵਰਗਾ ਨਾ ਕੋਈ ਆਉਣਾ ਵੀ ਕਈ ਰਹਿ ਸਾਜ਼ਿਸ਼ਾਂ ਰਚਦੇ ਪਰ ਇਤਿਹਾਸ तू ਰਚਦਾ ਰਿਆ हो कलाकार बड़े सुन ਲਈ ਕੋਈ ਲੱਗਿਆ ਨਹੀਂ ਤੇਰੇ ਹਾਨ ਦਾ ਹੋ ਦੁਨੀਆ ਵੀ ਕਿਵੇਂ ਜਰਦੀ ਪਤ ਚਰ ਚੱਚ ਸੀ ਕਸਾਨ ਦਾ ਹੋ ਬੇਰੀ ਬਣ ਕੇ ਬੋਲਿਆ ਤੂੰ ਕਾਹਦੀ ਕਰ ਗਿਆ ਏ ਦਿਲਦਾਨੀ ਤੂੰ ਮੜਾਇਆ ਰਾਮਾੜੀ ਕਰ ਗਿਆ ਏ ਹੋ ਲੰਦੇ ਸਿਸਕੀ ਮਾ ਹੁੰਦੇ ਲੰਦੇ ਤਰਨਾ ਲੱਤਾਂ ਖਿੱਚਦੇ ਸੀ ਫੋਟੋਆਂ ਖਿਚਾਉਂਦੇ ਕਰਨਾ ਆਹੀ ਗੱਲ ਬਾਈ ਤੇਰੀ ਦਸ ਦੀ ਕਮਾਈ ਲੋਕ ਜਾਉਣਾ ਛੱਡ ਤੇਰੇ ਵਾਂਗ ਚਾਉਂਦੇ ਮਰਨਾ ਹੇਟ ਵਾਲੀਆਂ ਘੱਟ ਸ਼ਕਲਾ ਤੈਨੂੰ ਚਾਹਣ ਵਾਲੀਆਂ ਬਹੁਤੀਆਂ ਨੇ ਤੇਰੀ ਮੌਤ ਉੱਤੇ ਵੀ ਟਿਕੇ ਨਹੀਂ ਮੱਲ ਲੰਗ ਪਬੰਦ ਡਿਊਟੀਆਂ ਤੇ ਕਿਸੇ ਨੋਰਤੇ ਤਾਰੇ ਕੇ ਅਮਰ ਸਾਲੇ ਕੈ ਜਿਹੜੇ ਮਾਰ ਕੇ ਆਖ ਦੇ ਸੀ ਰੋਂਗ ਤੇਰੀ ਸੋਚ ਤੇਰੇ ਰੂਟ ਨੂੰ ਬਣ ਦੇ ਨ ਸਕੇ ਹੁਣ ਦੇ ਕੇ ਟਰ ਬਿਊਟ ਨੂੰ ਸਾਰੀ ਦੁੱਤ ਤੋਤੀ ਦੁਨੀਆ ਹੋ ਰੱਪ ਨੂੰ ਵੀ ਪਾਪੀ ਆਖੂਗੀ ਇਤਿਹਾਸ ਵਿੱਚ ਦਰਜ ਹੋ ਨਾਲੇ ਤੇਰੀ ਤੇ ਥਾਪੀ ਬਾਪੂ ਨੋਂ ਦੇਖੀ ਜੋਵੇ ਹਾਲਤ ਜੋ ਤੂੰ ਮਾਂਦੀ ਕਰ ਗਿਆ ਏ ਦਿਲਦਾਨੀ ਤੂੰ ਮਾੜਾ ਯਾਰਾ ਮਾੜੀ ਕਰ ਗਿਆ ਏ ਦਿਲਦਾਨੀ ਤੂੰ ਮਾੜਾ ਯਾਰਾ ਮਾੜੀ ਕਰ ਗਿਆ ਏ ਹੋ ਸ਼ਕਲ ਵੀ ਕਬਕਾ ਰਿਆ ਗੱਲ ਦਿਲ ਨੂੰ ਕੱਲੀ ਕੱਲੀ ਲੱਗੀ ਸੀ ਆਪ ਤਾਂ ਚੋਬਰ ਸੌ ਸੀ ਬਾਲਾ ਕਲਮ ਹੀ ਉਹਦੀ ਕੱਲੀ ਸੀ ਰੋਂਦਾ ਮੁੜਿਆ ਮਿਲੇ ਗੀਤ ਨਹੀਂ ਕਰੇ ਸੱਦ ਕੇ ਠੱਕੀ ਸੀ ਆਪ ਵੀ ਜਟਨੀ ਦਬਦਾ ਸੀ ਨਾਲ ਪਿੰਡ ਹਵੇਲੀ ਗੱਡੀ ਸੀ ਨਿਊਜ਼ਪੇਪਰ ਯੂਕੇ ਦਾਸੀ ਗਾਰਡੀਅਨ ਨਾਮ ਦਾ ਜਿਹਦੇ ਵਿੱਚ ਚਰਚਾ ਸੀ ਤੇਰੇ ਇੱਕ ਸੇ ਉਹ ਨਹੀਂ ਇਹ ਇੱਕ ਪੰਜਾਬੀ ਸੀ ਤੇ ਉਹ ਪੰਜਾਬੀ ਥੋੜਾ ਭਰਾ ਸੀ ਹੋ ਇੱਕ ਵਾਰੀ ਆ ਜੇ ਮੁੜ ਕੇ ਸਾਡੀ ਸਦਾ ਹੀ ਮੁਰਾਦ ਰਹੂਗੀ ਤੇਰੀ ਕਲਮ ਤੇ ਆਵਾਜ਼ ਮਿੱਤਰਾ ਹੋ ਸਦਾ ਹੀ ਉਬਾਦ ਰਹੂਗੀ ਹੋ ਤੋਨੀ ਤੁਮੜਾ ਯਰਮੜੀ ਕਰ ਗਏ ਹੋ ਜਰਨੀ ਹੋਇਆ ਟਈਆਂ ਤੋਂ ਦਿਖ ਜਟਾ ਤੇਰੀ ਖੱਟੀ ਨੂੰ ਕਦੇ ਨਹੀਂ ਪੂਰਾ ਹੋਣਾ ਕਾਟਾ ਪਾ ਗਿਆ ਤੂੰ ਜੋ ਨੱਤੀ ਨੂੰ ਸਟਾਈਲ ਮਾਫੀਆ ਸੱਚੀ ਤੇਰਾ ਵਿਆਹ ਸਦੂਆ ਹੋਣਾ ਸੀ ਰਿਆ ਦੱਸਦੇ ਉਹਦੇ ਪੱਲੇ ਹੁਣ ਕੀ ਚੂੜਾ ਜੀ ਨੇ ਪਾਉਣਾ ਸੀ ਵਾਉਣਾ ਸੀ ਸਿਰ ਆਖਰੀ ਵਾਰੀ ਮਾਂ ਨੂੰ ਦੱਸ ਕੇ ਜਾਂਦਾ ਜੇ ਚੰਗਾ ਹੁੰਦਾ ਦੇਖ ਕੇ ਉਹਦੇ ਜਾਂਦਾ ਜੀ ਓ ਜੱਟ ਨਾਲੇ ਸੱਪ ਨਾ ਰਵੈਂਜ ਭੁੱਲੇ ਵੈਰ ਦਾ ਪਟਾਕਰੀ ਕਿਨੇ ਕਿਥੇ ਸੀ ਪਟਾਕਾ ਪਾਇਆ ਡੈਰ ਦਾ ਓ ਕਹਿੰਦੀ ਤੈਨੂੰ ਲੈਜੈਂਡ ਜੋ ਪਹਿਲਾਂ ਤਾਂ ਖੇਲਾਫ ਸੀ ਗੀਤਾਂ ਦੀ ਨਹੀਂ ਲੋੜ ਮੰਗੇ ਕਰੋ ਇਨਸਾਫ ਦੀ ਸੁਖੀ ਰਹਿਣੇ ਨਹੀਂ ਉਜਾੜ ਕਰਕੇ ਲਾਈਫ ਮਾਪਿਆਂ ਦੀ ਹਰੀ ਭਰੀ ਨੂੰ तरकी नु वितेर कर गए पीके कोप सबरांदे कर करी नु होगदा वे दी दा पोते उमा कर ग्या ए दिल दा तू माड़ा यारा माड़ी कर ग्या ए दिल तू मड़ा यारा मड़ी कर ग्या ए दिल तू मड़ा यारा मड़ी कर ग्या ए